टुडे इज द न्यू इयर्स ईव अखिरला ਦੋ ਹੈ 2021 ਦਾ ਇਹ ઈਸਵੀ ਕੈਲੰਡਰ ਅਨੁਸਾਰ ਹੈ ਦੇਖੋ ਅਕੋਰਡਿੰਗ ਟੂ ਸਿੱਖੀਜ਼ਮ ਸਾਡੇ ਧਰਮ ਦੇ ਵਿੱਚ ਸਿੱਖੀਜ਼ਮ ਧਰਮ ਹੈ ਇਹ ਸੰਪਰਦਾਇ ਨਹੀਂ ਹੈ ਕੋਈ ਸੰਪਰਦਾਵਾਂ ਅਗੇ ਜਮਾਤਾਂ ਨੇ ਜਿਵੇਂ ਟਕਸਾਲ ਹੈ ਨਿਹੰਗ ਸਿੰਘ ਸੇਵਾ ਪੰਥੀ ਨਰਮਲੇਕਾਰ ਸੇਵਾ ਵਾਲੇ ਇਹ ਨਾਨਕ ਸਰਵਾਲੇ ਜਿਹੜੇ ਕਹਿੰਦੇ ਨੇ ਨਾ ਸਿੱਖ ਸਮੁਦਾਇ ਹੈ ਨਹੀਂ ਇਹਨੂੰ ਤੁਸੀਂ ਸਮੁਦਾਇ ਨਾ ਸਮਝੋ ਸਾਫ ਬਾਣੀ ਵਿੱਚ ਲਿਖਿਆ ਹੈ ਨਾ ਹਮ Hindu ਨਾ Musalman ਅੱਲਾਹ ਹਰਾਮ ਕੇ ਪਿੰਡ ਉਪਰਾਰ ਅਸੀਂ ਅਕਾਲ ਪੁਰਖ ਦੇ ਫੋਲੋਅਰ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਸਮ ਗ੍ਰੰਥ ਦਾ ਕਿਉਂ ਖੰਡਨ ਕੀਤਾ ਜਾਂਦਾ ਕਿਉਂਕਿ ਉਹ ਇੱਕ ਸਿੱਖ ਜਗਤ ਦਾ ਗ੍ਰੰਥ ਹੈ ਜਿੱਚ ਸਾਫ ਲਿਖਿਆ ਹੈ ਧਰਮ ਹੈ ਤਿੰਨ ਬੇਦੀਨ ਕੀ ਕੁੱਲ ਵਿਖੇ ਪ੍ਰਗਟੇ ਨਾਨਕ ਰਾਏ ਅੱਗੇ ਕੀ ਕਹਿੰਦੇ ਨੇ ਤਿੰਨ ਇਹ ਕਲਮੋ ਧਰਮ ਚਲਾਇਓ ਸਭ ਸਾਧਨ ਕੋ ਰਹਾ ਬਤਾਇਓ ਇਹ ਧਰਮ ਚਲਾਇਆ ਹੈ ਹੁਣ ਸਿੱਖ ਧਰਮ ਹੈ ਇਹਦਾ ਜੇ ਤੁਸੀਂ ਸਿਧਾਂਤ ਪੜ੍ਹਨਾ ਹੈ ਨਾ ਇੱਕ ਸ਼ਬਦ ਪੜ੍ਹਾ ਕਰੋ ਗੁਰ ਸਤਗੁਰ ਕਾਜੋ ਸਿੱਖ ਅਖਾਇ ਇਹ ਡੈਫੀਨੇਸ਼ਨ ਹੈ ਸਿੱਖੀ ਦੀ ਗੁਰੂ ਗ੍ਰੰਥ ਸਾਹਿਬ ਵਿੱਚ ਸਿੱਖ ਧਰਮ ਦਾ ਨਵਾਂ ਸਾਲ 1 ਜਨਵਰੀ ਨੂੰ ਨਹੀਂ ਚੜਦਾ एक ਚੇਤਰ ਨੂੰ ਚੜਦਾ ਹੈ ਮਾਰਚ ਵਿੱਚ ਜਿਹੜੀ ਸੰਗਰਾਦ ਹੁੰਦੀ ਹੈ ਉਦੋਂ ਔਰ ਮੈਂ অথੈਨਟਿਕਲੀ ਇਹ ਪ੍ਰੂਵ ਕਰਾਂਗਾ ਅਸਲ ਵਿੱਚ ਕੁਦਰਤ ਵੀ ਇਹ ਕਬੂਲਦੀ ਹੈ ਵੀ ਹੁਣ ਸਭ ਨਵੀਨ ਹੋ ਗਿਆ ਇਹ ਹੀ ਨਵਾਂ ਸਾਲ ਹੈ ਉਦਾਹਰਣ ਦਿੰਨਾ ਹੈ ਤੁਹਾਨੂੰ ਮੈਂ ਜਦੋਂ ਤੁਸੀਂ 12 ਮਹਾ ਮਾਂਜ ਮਹੱਲਾ ਉਥੇ ਕੀ ਆਉਂਦਾ ਚੇਤ ਗੋਵਿੰਦ ਅਰਾਧੀਆ ਹੋਵੇ ਆਨੰਦ ਕਣਾ ਚੇਤ ਦਾ ਮਹੀਨਾ ਸਾਡੇ ਬਿਕਰਮੀ ਸਮਤ ਦਾ ਨਾਨਕ ਸ਼ਾਹੀ ਸਮਤ ਦਾ ਪਹਿਲਾ ਮਹੀਨਾ ਹੈ ਹੁਣ ਹੈ ਕੀ ਹੈ ਚੇਤ ਦੇ ਮਹੀਨੇ ਅਕਾਲ ਪੁਰਖ ਦਾ ਜਿਹੜਾ ਸਿਮਰਨ ਕਰੇ ਨਾ ਭਾਵ ਨਵੇਂ ਸਾਲ ਤੋਂ ਨਾਮ ਜਪਣਾ ਸ਼ੁਰੂ ਕਰਦੇ ਹੋ ਜੇ ਪਿੱਛੇ ਅਜਾਈ ਨੰਘਿਆ ਸਾਲ ਤੇ ਤੁਹਾਡਾ ਜੀਵਨ ਸਫਲਾ ਮਹਾਰਾਜੇ ਸਾਨੂੰ ਉਪਦੇਸ਼ ਕਰਦੇ ਨੇ ਲੋਜੀਕਲ ਰੀਜ਼ਨ ਹੈ ਇਹਦੇ ਪਿੱਛੇ ਹੁਣ ਦੇਖੋ ਹੁੰਦਾ ਕੀ ਹੈ ਵੈਸੇ ਤੇ ਸ਼ੇਰ ਰੁੱਤ ਆਪਾਂ ਕਹਦੇ ਨੇ ਆਪਾਂ ਮੁੱਖ ਚਾਰ ਰੁੱਤਾਂ ਮੰਨਦੇ ਆਂ ਥੇਰ ਆਰ 4 ਸੀਜ਼ਨਸ ਇਨ ਇੰਡੀਆ ਪਹਿਲਾ ਕਿਹੜਾ ਹੈ ਸਪ੍ਰਿੰਗ ਬਸੰਤ ਰੁੱਤ ਦੂਸਰਾ ਹੈ ਸਮਰ ਗਰਮੀਆਂ ਤੀਸਰਾ ਹੈ ਫਾਲ ਪੱਤਝੜ ਚੌਥਾ ਹੈ ਵਿੰਟਰ ਸਰਦੀਆਂ ਹੁਣ ਸਪ੍ਰਿੰਗ सीजन ਵਿੱਚ ਬਸੰਤ ਰੁੱਤ ਵਿੱਚ ਕੀ ਹੁੰਦਾ ਹੈ ਜੋ ਮਾਰਚ ਦੇ ਅੱਧ ਚੋਂ ਸ਼ੁਰੂ ਹੁੰਦਾ ਹੈ ਵਿਦਵਾਨ ਲਿਖਦੇ ਨੇ ਇਨ ਸਪ੍ਰਿੰਗ ਅਰੂਰ ਰਿਵਾਈਵਡ ਜਿਹੜੀਆਂ ਜੜਾਂ ਨੇ ਨਾ ਵਨਸਪਤੀ ਐ ਉੱਪਰ ਫੁੱਲਤ ਹੋਣ ਲੱਗ ਪੈਂਦੀ ਐ ਉਹ ਹਰੀ ਭਰੀ ਹੋਣ ਔਰ ਉਹਦੇ ਖੇੜੇ ਤੋਂ ਧਰਤੀ ਤੇ ਹਰੀ-ਭਰੀ ਹੋਈ ਵਨਸਪਤੀ ਤੋਂ ਪਤਾ ਲੱਗਦਾ ਹੈ ਨਵੀਆਂ ਜੀਵਨ ਮਿਲ ਗਿਆ ਹੈ। ਬਸੰਤ ਰੁੱਤ ਵਿੱਚ ਹੀ ਜਦੋਂ ਥੋੜੀ-ਥੋੜੀ ਗਰਮੀ ਸ਼ੁਰੂ ਹੁੰਦੀ ਹੈ ਪਹਾੜਾਂ ਤੇ ਜਿਹੜੀ ਸਨੋਫਾਲ ਹੋਈ ਸੀ ਬਰਫ਼ ਸੀ ਉਹ ਖੁਰੀ ਪਾਣੀ ਬਣ ਕੇ ਨਦੀਆਂ ਨਾਲਿਆਂ ਝਰਨਿਆਂ ਰਾਹੀਂ ਉਹ ਸਾਗਰ ਤੱਕ ਮੰਜ਼ਲੇ ਮਕਸੂਦ ਤੱਕ ਪਹੁੰਚ ਗਈ। ਸਾਨੂੰ ਗੁਰਾਂ ਸਮਝਾਇਆ ਹੈ ਚੇਤ ਚੜ ਗਿਆ ਹੈ ਨਵਾਂ ਸਾਲ ਚੜ ਗਿਆ ਹੈ ਸਿੱਖਾ ਜਿਵੇਂ ਨਦੀਆਂ ਨਾਲੇ ਸਮੁੰਦਰ ਤਾਈ ਪਹੁੰਚੇ ਨੇ ਰੱਬ ਦੇ ਗੀਤ ਗਾ ਆਪਣੀ ਮੰਜ਼ਲ ਤੱਕ ਪਹੁੰਚ ਤੇ ਜੀਵਨ ਸਫਲਾ ਕਰ ਸਾਗਰ ਵਿੱਚ ਇੱਕ ਮਿਕ ਹੋ ਜਾ ਵਨਸਪਤੀ ਵੀ ਚੇਤ ਤੋਂ ਪਰਫੁੱਲਤ ਹੁੰਦੀ ਹੈ ਹੁਣ ਜਨਵਰੀ ਇਹ ਨਹੀਂ ਸੀਤ ਪੈਂਦੀ ਹੈ ਫਸਲਾਂ ਪਰਫੁੱਲਤ ਨਹੀਂ ਹੁੰਦੀਆਂ ਉਹਨਾਂ ਦਾ ਖੇੜਾ ਰੁਕ ਜਾਂਦਾ ਹੈ ਅਸਲ ਨਵਾਂ ਜੀਵਨ ਬਸੰਤ ਰੁੱਤ ਵਿੱਚ ਹੀ ਪ੍ਰਾਪਤ ਹੁੰਦਾ ਹੈ ਇਹ ਗੁਰੂ ਨਾਨਕ ਸਾਹਿਬ ਨੇ ਸੋਚ ਵਿਚਾਰ ਕਰਕੇ ਹੀ ਸਾਨੂੰ ਨਵੇਂ ਸਾਲ ਦਾ ਆਗਾਜ਼ ਇੱਕ ਚੇਤ ਤੋਂ ਬਖਸ਼ਿਆ ਸੀ ਸਿਖਾ 1 ਜਨਵਰੀ ਤੋਂ ਨਹੀਂ ਕਿਧਰੇ ਟਪਲਾ ਖਾ ਗਏ ਗੋਰੇ ਲੋਕ ਠੀਕ ਹੈ ਮੁਬਾਰਕ ਹੈ ਨਵਾਂ साल ਚੜ रहा है दो ਕੱਲ ਨੂੰ ਪਰ ਸਾਡਾ ਸਾਲ ਇੱਕ ਚੇਤਰ ਨੂੰ ਸਿੱਖਾ ਚੜਨਾ ਹੈ ਠੀਕ है ਤੂੰ ਇਸਾਈਆਂ ਦੀਆਂ ਖੁਸ਼ੀਆਂ 'ਚ ਸ਼ਾਮਲ ਹੋ ਨਵੇਂ ਸਾਲ ਦੀਆਂ ਵਧਾਈਆਂ ਦੇ ਪਰ ਜਿੰਨਾ ਇਕੱਠ ਤੂੰ ਗੁਰਦੁਆਮ ਅੰਦਰ 31 ਦਸੰਬਰ ਨੂੰ ਕਰਦਾ ਹੈ ਜਦੋਂ ਗੁਰੂ ਨਾਨਕ ਦੇ ਹੁਕਮ ਵਿੱਚ ਜੋ ਨਵੇਂ ਸਾਲ ਦੀ ਪਹਿਲੀ ਤਰੀਕ ਆਉਣ ਵਾਲੀ ਹੁੰਦੀ ਹੈ ਉਦੋਂ ਤੈਨੂੰ ਚੇਤਾ ਹੀ ਉਦੋਂ ਤੂੰ ਖਸਮ ਦੀ ਸਿੱਖਿਆ ਨੂੰ ਛੱਡ ਦਿਨਾ ਹੈ ਭੁਲਾ ਦਿਨਾ ਹੈ ਸਾਡਾ ਸੰਮਤ ਚੱਲ ਰਿਹਾ ਹੈ ਇਹ 2078 ਤੇ 2090 ਸੰਮਤ ਸ਼ੁਰੂ ਹੋਣਾ ਹੈ ਇੱਕ ਚੇਤਰ ਤੋਂ ਆਉਣ ਵਾਲੀ ਮਾਰਚ ਤੋਂ ਉਦੋਂ ਵੀ ਗੁਰੂ ਘਰ ਆਇਓ ਉਦੋਂ ਵੀ ਬੇਨਤੀਆਂ ਕਰਿਓ ਬਾਪੂ ਤੇਰੇ ਹੁਕਮ ਵਿੱਚ ਆਏ ਆ ਜਿੱਦਾਂ ਨਦੀਆਂ ਵਹਿ ਕੇ ਸਾਗਰ ਤੱਕ ਜਾ ਰਹੀਆਂ ਹੈ ਕਿਰਪਾ ਕਰ ਕਿਦਰੇ ਕੋਈ ਅੜਚਨਾ ਆਵੇ ਜੀਵਨ ਵਿੱਚ ਬਾਣੀ ਪੜਦਿਆਂ ਪੜਦਿਆਂ ਤੇਰੇ ਨਾਲ ਇੱਕ ਮਿਕ ਹੋ ਜਾਈਏ ਇਹ ਬੇਨਤੀ ਕਰਿਓ ਔਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਇੱਕ ਪੰਕਤੀ ਪੜ ਕੇ ਫਤਿਹ ਬੁਲਾਵਾ ਮਹਾ ਦਿਵਸ ਮੂਰਤ ਭਲੇ ਜਿਸ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰ ਹਰੇ ਅਸੀਂ ਕਿਉਂ ਨਵਾਂ ਸਾਲ ਗੁਰੂ ਦੇ ਦਰ ਤੋਂ शुरू करना ਚਾਹੁੰਦੇ ਹਾਂ कारण ਇਹ ਹੁੰਦਾ ਹੈ ਪਾਤਸ਼ਾਹ ਚਾਹੇ ਮਾਂ ਨੇ ਮਹੀਨੇ ਨੇ ਦਿਵਸ ਨੇ ਮੂਰਤ ਨੇ ਘੜੀਆਂ ਨੇ ਲੱਖ ਵਿਗਨ ਸਾਡੇ ਜੀਵਨ ਵਿੱਚ ਆਉਣੇ ਹੋਣ ਜੇ ਤੇਰੇ ਦਰ ਤੇ ਕਦਮ ਬੋਸੀ ਕੀਤੀ ਤੇਰੀ ਨਦਰ ਹੋ ਗਈ ਤੇ ਬਾਪੂ ਇਹ ਸਾਲ ਕੀ ਜੀਵਨ ਹੀ ਸਫਲਾ ਹੋ ਜਾਵੇਗਾ ਸੋ ਇੰਗਲਿਸ਼ ਕੈਲੰਡਰ ਅਨੁਸਾਰ ਕੱਲ ਨੂੰ 2022 ਨਵਾਂ ਤੁਹਾਡੇ ਲਈ ਇਹ ਸੁੱਖਾਂ ਭਰਿਆ ਲੰਘੇ ਬਾਣੇ-ਬਾਣੇ ਦੇ ਧਾਰਨੀ ਬਣੋ ਖੰਡੇ-ਬਾਟੇ ਦੀ ਪੌੜ ਛਕੋ ਇਹ ਜੀਵਨ ਸਫਲਾ ਹੋਵੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਖੁਦ-ਖੁਦਾ ਤੁਹਾਡੇ ਜੀਵਨ ਚੋਂ ਵਿਗਨਾ ਦਾ ਨਾਸ਼ ਕਰਨ